ਯੋ ਪੰਨ ਲਾ ਲਾ ਸਾਰੇ ਕੀ ਆਈ ਲਈ ਵਰਕਰ ਕੀ ਆਈ ਲਈ ਮੋਰੀ ਦੀ ਲਧਿਆਣਾ ਤੋਂ ਆਏ ਮੇਰੇ ਵੀਰਾਂ ਨੂੰ ਬੇਨਤੀ ਆ ਕੁਰਸੀਆਂ ਆ ਕੇ ਆਇਓ ਬੱਲੇ ਆਇਓ ਸਾਰੇ ਸਾਰੇ ਮੇਰੇ ਵੀਰ ਕੁਰਸੀਆਂ ਤੇ ਬੈਠ ਜਾਓ ਆ ਜਾਓ ਸਾਰੇ ਮੇਰੇ ਵੀਰ ਕੁਰਸੀਆਂ ਜੀ ਆਇਆਂ ਨੂੰ ਸਾਡੇ ਬੀਐਸਡੀ ਦੇ ਵਿੱਚ ਅੱਜ ਮੋਹਿਤ ਮਹਿੰਦਰਾ ਜੀ ਦਾ ਪਰਮਾ ਸਵਾਗਤ ਹੋਇਆ ਜਿੱਥੇ ਉਹਨਾਂ ਨੂੰ ਲੱਡੂਆਂ ਦੇ ਵਿੱਚ ਤੋਲਿਆ ਗਿਆ ਤੇ ਇੱਥੇ ਪਾਸਾ ਚੁਗੀ ਤੋਂ ਪੂਰਾ ਮਾਹੌਲ ਸੀ ਜੋ ਸਾਹਿਬ ਤਾਦਾ ਬੋਲ ਪਕਿਆ ਹੋਇਆ ਹੈ ਚੋਣਾ ਦੇ ਮੌਦਿਕ ਪੋਪਾ ਕਲਵਾਨ ਸਾਡੇ ਅੰਸ਼ੀ ਸਾਹਿਬਾ ਬੋਬੀ ਜੀ ਜਿਆਨੋ ਸਾਡੇ ਫਲਰਾਜ ਤੁਸੀਂ ਦੇਖ ਸਕਦੇ ਹੋ ਪਟਿਆਲਾ ਦਿਹਾਤੀ ਤੋਂ ਅ ਸ੍ਰੀ ਮੋਦਿੰਦਰ ਜੀ ਤੋਂ ਅਸੀਂ ਦੇਖ ਸਕਦੇ ਤ੍ਰਿਪ ਕੀ ਕਹੋਗੇ ਜੋ ਤ੍ਰਿਪੜੀ ਦੇ ਵਿੱਚ ਭਾਰੀ ਹਜੂਮ ਦਾ ਕੱਟ ਦਿਖਾਈ ਦੇ ਰਿਹਾ ਤੁਸੀਂ ਕੀ ਲੱਗਦਾ ਤੁਹਾਨੂੰ ਦੇਖੋ ਲੋਕਾਂ ਦੇ ਵਿੱਚ ਤੇ ਸਾਰੇ ਹਲਕੇ ਦੇ ਵਿੱਚ ਬੜਾ ਜੋਸ਼ ਹੈ ਜੀ ਜੀ ਕਿਉਂਕਿ ਇਹ ਨੌਜਵਾਨਾਂ ਦੀ ਇਲੈਕਸ਼ਨ ਹੈ ਤੇ ਨੌਜਵਾਨਾਂ ਨੇ ਲੜਨੀ ਹੈ ਤੇ ਜਿਹੜੇ ਮੁੱਦੇ ਵੀ ਚੱਕੇ ਜਾਣਗੇ ਉਹ ਵੀ ਨੌਜਵਾਨਾਂ ਦੇ ਮੁੱਦੇ ਚੱਕੇ ਜਾਣਗੇ ਤੇ ਬੜਾ ਖੁਸ਼ੀ ਦਾ ਜੋ ਕੀ ਪੰਜ ਏਜੰਡੇ ਕੀ ਹੋਣਗੇ ਯਾਰ ਸਭ ਤੋਂ ਪਹਿਲਾ ਏਜੰਡਾ ਹੈ ਕਿ ਨੌਜਵਾਨਾਂ ਨੂੰ ਸੰਭਾਲਣ ਦਾ ਇਸ਼ੂ ਜੀ ਕਿਉਂਕਿ ਦੇਖੋ ਪੰਜ ਸਟੇਟਾਂ ਜਿਹੜੀਆਂ ਹੈਗੀਆਂ ਨੇ ਜਿੱਥੇ ਇਲੈਕਸ਼ਨ ਹੋਣ ਜਾ ਰਹੀ ਹੈ ਜੀ ਉਹਨਾਂ ਵਿੱਚ ਜਿਹੜਾ ਬੇਰੋਜ਼ਗਾਰੀ ਦਾ ਰੇਅ ਉਹ ਬਹੁਤ ਵੱਧ ਗਿਆ ਹੈ ਇਹ ਡੇਟਾ ਆਇਆ कि आज ਇਹਨਾਂ ਨੂੰ ਸੰਭਾਲਣਾ ਹੈ ਤੇ ਇੱਕ ਲੀਡਰਸ਼ਿਪ ਤੋਂ ਬਿਨਾ ਸਟਰੋਂਗ ਲੀਡਰਸ਼ਿਪ ਤੋਂ ਬਿਨਾ ਪੋਸੀਬਲ ਨਹੀਂ ਹੈ ਤੇ ਜੋ ਜਰਨਜੀ ਚੰਨੀ ਜੀ ਨੇ ਰੂਪਰੇਖਾ ਤੇ ਸੁਪਨਾ ਦਿਖਾਉਣਾ ਪੰਜਾਬ ਨੂੰ ਜੀ ਦਿਖਾ ਰਹੇ ਨੇ ਤੇ ਕੰਮ ਕਰਕੇ ਦਿਖਾਇਆ ਹੈ ਤੇ ਮੈਨੂੰ ਐ ਲੱਗਦਾ ਵੀ ਸਮਾਜ ਨੂੰ ਬਿਹਤਰ ਕਰਨ ਦੇ ਵਿੱਚ ਅਚਨ ਨਹੀਂ ਸਾਡਾ ਬੜਾ ਵੱਡਾ ਹੀ ਹੋ ਜਾਂਦਾ ਨੂੰ ਜਾਰੀ ਤੁਸੀਂ ਕੀ ਕਹੋਗੇ ਜੋ ਤ੍ਰਿਪੁਰੇ ਦੇ ਵਿੱਚ ਪਾਰੀ ਹਜੂਮ ਜੋ ਜਿਸ ਤਰ੍ਹਾਂ ਲਗਾ ਲੋ ਅਕਾਲੀ ਦਲ ਲਗਾ ਲੋ ਜਾਂ ਆਜ਼ਾਦ ਹੇ ਇਹ ਤਾਂ ਪਿਆਰ ਹੈ ਮੇਰੇ ਨੌਜਵਾਨ ਸਾਥੀਆਂ ਦਾ ਕਿਉਂਕਿ ਨਯੂਥ ਕਾਂਗਰਸ ਜਿਹੜੀ ਮੈਂਬਰਸ਼ਿਪ ਹੋਈ ਸੀ ਉਹ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਇਸ ਹਲਕੇ 'ਚ ਹੋਈ ਹੈ ਤੇ ਤਾਂ ਕਰਕੇ ਤੁਸੀਂ ਦੇਖੋ ਨੌਜਵਾਨਾਂ ਨਾਲ ਬੜਾ ਪਿਆਰ ਹੈ ਤੇ ਸਾਡੇ ਭਰਾ ਨੇ ਸਾਡੀਆਂ ਭੈਣਾਂ ਨੇ